ਦਾਮਾਂਗੇ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਡਾ ਅਗਲਾ ਦੌਰ ਹੈ ਸਰਸੋਂ ਗੰਗਾ ਦਾ ਯਾਨੀ ਕਿ ਰੋਣੇ ਟੋਣੇ ਦਾ ਤੇ ਮੇਰੀ ਅਗਲੀ ਮੁਰਾਦ ਹੈ ਦਰਦ ਦੇ ਬਾਸ਼ਾ ਪਹੁੰਡ ਪਰ ਕਿਲਾ ਤਸਮਾ ਖੁੱਲ ਗਿਆ ਜੀ ਹਾਂ ਜੀ ਪੜਕੀਲਾ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਪਿੰਡੋਂ ਹੀ ਆਇਆ ਜੀ ਨਹੀਂ ਮੇਰਾ ਮਤਲਬ ਹੈ ਕਿਵੇਂ ਆਏ ਹੋ ਤੁਸੀਂ ਸਾਈਕਲ ਤੇ ਆਏ ਹੋਰ ਪਿੰਡੋਂ ਕੁਝ ਹੈਲੀਕਾਪਟਰ ਹੁੰਦੇ ਆ ਜੀ ਅੱਛਾ ਪੜਕੀਲਾ ਜੀ ਕੀ ਸ਼ੌਕ ਨੇ ਤੁਹਾਡੇ ਅੱਜ ਨਲਲਕਾਰ ਨਾਲ ਮੱਤਿਦਾਰ ਗਈ ਤੁਜਲਲਕਾਰ ਨਾਲ ਗਾਣਰ ਗਈ ਟੀਜਲਲਕਾਰ ਨਾਲ ਦੁੱਧ ਪੀ ਕੇ ਕੱਟਾ ਸਿੱਧਾ ਆਣ ਕੇ ਖੋਲਨੀ ਦੇ ਵਿੱਚ ਵਜਿਆ ਨਿਕਟਾ ਫਿਰਦਾ ਫਿਰਦਾ ਧੂੜੀ ਦੇ ਨਾਲ ਰੱਜਿਆ ਨਿਕਟਾ ਫਿਰਦਾ ਫਿਰਦਾ ਧੂੜੀ ਦੇ ਨਾਲ ਰੱਜਿਆ ਨਿਕਟਾ ਫਿਰਦਾ ਬਈ ਬਾਤ ਹੈ ਕਿ ਬੜਾ ਸੋਨਾ ਗਾਣਾ ਗਾਇਆ ਤੁਸੀਂ ਹਾਂਜੀ ਜਜਸ ਕਿਵੇਂ ਲੱਗਿਆ ਤੁਹਾਨੂੰ ਇਹਨਾਂ ਦੇ ਕੱਟੇ ਦਾ ਦਰਦ ਹਾਂ ਢਕੀਲਾ ਜੀ ਬਹੁਤ ਹੀ ਵਧੀਆ ਗਾਇਆ ਤੁਸੀਂ ਬੜੇ ਸੁਰ ਦੇ ਵਿੱਚ ਬੜੇ ਤਾਲ ਦੇ ਵਿੱਚ ਗਾਇਆ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਸ ਗੱਲ ਦੀ ਕੋ ਇੱਕ ਕੱਟੇ ਚ ਇੰਨਾ ਦਰਦ ਭਰਦਾ ਮੈਂ ਚਾਹਣਾ ਅਗਲੇ ਦੇ ਵਿੱਚ ਇਹ ਕੱਟਾ ਝੋਟੇ ਦੀ ਤਰ੍ਹਾਂ ਕੀ ਬੇਟਾ ਲਾਈਕ ਮੈਂ ਲਾਈਕ ਲਾਰੀ ਜੀ ਨਾਲ ਤੁਸੀਂ ਕੱਟਾ ਦੀ ਜਗ੍ਹਾ ਘੋੜਾ ਗਧਾ ਗਾਣੇ ਚ ਵਰਤਦੇ ਤੁਹਾਡਾ ਗਾਣਾ ਜਿਹੜਾ ਹੋਰ ਵੀ ਤਕੜਾ ਹੋਣਾ ਨਹੀਂ ਗਧੇ ਦੀ ਲੋੜ ਨਹੀਂ ਵੈਸੇ ਜੇ ਸਾਹਮਣੇ ਤੁਸੀਂ ਆਪਣੀ ਗੱਲ ਨਾਲ ਲਓ ਮੈਂ ਤੁਹਾਡੀ ਗੱਲ ਨਹੀਂ ਕੀਤੀ ਹਾਂਜੀ ਮੈਡਮ ਰੋਣੇ ਧੋਣੇ ਦੇ ਇਸ ਤੌਰ ਨੂੰ ਅੱਗੇ ਵਧਾਉਂਦੇ ਹੋਏ ਹੁਣ ਜਿਸ ਕਲਾਕਾਰ ਨੂੰ ਮੈਂ ਪੇਸ਼ ਕਰਨ ਜਾ ਰਹੀ ਹਾਂ ਵੈਸੇ ਤਾਂ ਉਹ ਪੰਗੜੇ ਦਾ ਕਲਾਕਾਰ ਹੈ ਪਰ ਉਹ ਆਪਣੇ ਪੰਗੜੇ ਵਿੱਚ ਦਰਦ ਕਿਵੇਂ ਧਰਦਾ ਹੈ ਇਹ ਤੁਸੀਂ ਆਪ ਵੇਖੋਗੇ ਮੇਰੀ ਮੁਰਾਦਾ ਕਪਿਲੇਸ਼ ਅਹ ਅੰਜੀ ਇਜਾਜ਼ਤ ਹੈ ਅਹ ਹਰ ਦੇ ਹਰ ਦੀ ਇਜਾਜ਼ਤ ਹੈ ਸ਼ੁਕਰੀਆ ਕੀ ਕੱਲ ਕੱਪ ਪੂਜੀ ਤੁਸੀਂ ਰੌਂਡ ਕਿ ਲੱਗ ਪਏ ਸੈੱਟ ਸੰਗ ਦਾ ਰੌਂਡ ਅਪ ਅੰਜੀ ਫੀਲਿੰਗ ਅੰਜੀ ਪੰਜਾਬ ਦੀਆਂ ਧੀਆਂ ਪੈਣਾ ਦਾ ਦਰਦ ਸੁਣਾਉਣ ਲੱਗਿਆ ਤੇ ਰਿਕਾਰਡ ਦੇ ਨਾਲ ਉਸਤਾਖੀਬਤ ਮਾਫ ਕਰ ਲੈ ਦੱਬ ਨੇ ਬਾਤ ਬਾਤ ਦੱਬ ਨੇ ਬਾਤ ਬਾਤ ਦੱਬ ਨੇ ਬਾਤ ਬਾਤ ਦੱਬ ਮਾਇਆ ਸਰ ਕੋਟੇ ਤੋ ਡਿਗ ਮਾਇਆ ਕੋਟੇ ਤੋ ਡਿਗ ਮਾਇਆ ਸ਼ੁਕਰੀਆ ਬੰਦੀ ਸ਼ੁਕਰੀਆ तो डिग मैया कोठे तो डिग लोकां दियां थौ थौ तो लत्ता टुटियां तेरा फुट जावे टड्ड मैया लोकां तेरा टूट जाए टिडू, भाई मेरी बात सुन मन्या है मन्या भी है सैड सॉन्ग है ਪਰ ਇੰਨਾ ਵੀ ਸੈਰ ਨਾ ਹੋਵੇ ਬੰਦਾ ਹੀ ਮਾਰਦਾ ਤੁਸੀਂ ਬਾਕੀ ਧੀਆ ਪੈਣਾ ਦਾ ਗੀਤ ਕਹਿੰਦੇ ਧੀਆ ਕਿੱਥੇ ਸੀ ਮੈਨੂੰ ਦੱਸੋ ਸਰ ਆਪਣੀ ਵਾਈਫ ਨੂੰ ਇਹ ਬੰਦਾ ਬਹੁਤ ਤੰਗ ਕਰ ਰਿਹਾ ਸੀ ਸਰ ਉਹ ਉਹਦੇ ਅੰਦਰੋਂ ਹੂਕ ਨਿਕਲੀ ਸਰ ਵੀ ਉਹ ਦੇਖ ਕੇ ਉਹ ਕਿ ਮਾਰਨੇ ਦੀ ਚਾਹੁੰਦੀ ਨੇ ਨਾ ਉਹ ਅਬ ਸਰ ਸਰ ਜੀ ਸੁਣਾਓ ਬੱਬਲ ਨੇ ਪਾ ਤਾ ਤਾ ਤਾ ਚਿੜੀ ਉੱਡੀ ਹੈ ਬਨੇ ਰੇ ਤੋਹ ਫਿਰ ਫਟਫਟ ਮਾਫ ਕਰ ਸਰ ਚਿੜੀ ਉੱਡੀ ਹੈ ਬਨੇ ਰੇ ਤੋਹ ਚਿੜੀ ਉੱਡੀ ਹੈ ਬਨੇ ਰੇ ਤੋਹ ਉਹ ਚਿੜੀ ਉੱਡੀ ਐ ਬਨੇਰੇ ਤੋਂ ਅਕਲੇ ਵੀ ਚੱਲੋ ਚਿੜੀ ਇਹਦੇ ਬਾਰੇ ਕਿ ਜੇ ਤੁਸੀਂ ਚਿਰੀ ਚਿਰੀ ਘਾਰੇ ਚ ਵਰਤੀ ਤੇ ਚਿਰੀ ਦੀ ਜਗ੍ਹਾ ਕੋਈ ਗਾਣਾ ਹੋਰ ਹੀ ਵਧੀਆ ਹੁੰਦਾ ਕਬੂਤਰ ਵਰਤ ਲੈਣਾ ਨੇ ਕੋਸ਼ਿਸ਼ ਕਰੋ ਜੀ ਠੀਕ ਹੈ ਭਾਂਜੀ ਜੀ ਅੱਛਾ ਜਨਵਾਦਾਂ ਦੇ ਕਾਬੂ ਰੱਖੋ ਹਾਂ ਰੋਣੇ ਧੋਣੇ ਦੇ ਦਸਤਾਰ ਨੂੰ ਅੱਗੇ ਵਧਾਉਂਦੇ ਹੋਏ ਮੇਰੀ ਅਗਲੀ ਮੁਰਾਦ ਹੈ ਠੰਬਾ ਠੱਲੇ ਵਾਲੀਆਂ ਕੀ ਹੋ ਗਿਆ ਠੱਲੇ ਵਾਲੀ ਜੀ ਤੁਸੀਂ ਐਨੇ ਉਦਾਸ ਤੁਸੀਂ ਰੋਣੇ ਧੋਣੇ ਆਏ ਹੋ ਦੌਰ ਚ ਬੁਲਾਇਆ ਤਾਂ ਫਿਰ ਹੁਣ ਹੱਸਦੇ ਆਏ गाना सुनाओ चलो <laughs> हैं <laughs> जी से तो रोने तो लगे कहंदा है कने भी ये रोने तोने दा दौर है तो सब तो रोन नंबर रोण दी सौ मार दी मैं ना सची रोपूंगा जमीन बेच के आया तन्ने किल्ले कल्ले आलिया जी ए मतलब रोना नहीं मतलब ये है ਇਹ ਦਰਦ ਤੁਸੀਂ ਆਪਦੇ ਗਾਣੇ ਚ ਲੈ ਕੇ ਆਓ ਗਾਣੇ ਚ ਚਲੋ ਦਰਦ ਇੰਨਾ ਜ਼ਿਆਦਾ ਗਾਣਾ ਥੱਲੇ ਜਾ ਪਹਿਣ ਪਹਿਲਾਂ ਦਰਦ ਕੱਢ ਲੈਣ ਤੋਂ ਗਾਣਾ ਫੇਰ ਨਿਕਲੂਗਾ ਯਾਰ ਅਸੀਂ ਜਾ ਕੇ ਘਰ ਕੋ ਕੰਮ ਵੀ ਕਰਨਾ ਗਾਣਾ ਗਾਵਾ ਬੈਲੇ ਅਸੀਂ ਜੇ ਘਰੇ ਕੰਮ ਹੁੰਦਾ ਫਿਰ ਜੱਜ ਕਿਉਂ ਬਣਦੇ ਚਲੋ ਅਕਰਮ ਰਾਹੀ ਜੀ ਤੁਸੀਂ ਆਪਣਾ ਗਾਣਾ ਪੇਸ਼ ਕਰੋ ਚਲੋ ਹਾਂਜੀ ਹਾਂਜੀ ਚਲੋ ਮੇਰੇ ਪਿੱਛੇ ਪਿਛੇ ਆ ਸ਼ੁਰੂ ਕਰੋ ਡੋਲੀ ਤੁਰ ਲੱਗੀ ਆ ਕੁੜੀ ਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੱਤੂਰੀ ਤੇਰੀ ਢੋਲੀਨੀ ਟਿੰਗਲਿੰਗੜਿੰਗ ਟਿੰਗ ਮੈਂ ਦਾਰੂ ਦੀ ਬੋਤਲ ਖੋਲੀਨੀ ਟਿੰਗਲਿੰਗਲਿੰਗ ਟਿੰਗ ਟਿੰਗੜਿੰਗ ਜੱਤੂਰੀ ਸੀ ਤੇਰੀ ਢੋਲੀਨੀ ਮੈਂ ਦਾਰੂ ਦੀ ਬੋਤਲ ਖੋਲੀਨੀ ਤੇ ਮੋਟਾ ਜਾ ਪੈਗ ਲਾਇਆ ਸੀ ਗੱਲ ਤੇਰੇ ਵਿਆਹ ਵਿੱਚ ਆਣਦੀ ਐ ਮੈਂ ਬੇਟਰ ਬਣ ਕੇ ਆਇਆ ਸੀ ਗੱਲ ਤੇਰੇ ਵਿਆਹ ਵਿੱਚ ਆਣਦੀ ਐ ਮੈਂ ਬੇਟਰ ਬਣ ਕੇ ਕਾਸ਼ਕ ਦਾ ਦਰਦ ਹੈ ਆਪਣੀ ਮਹਿਬੂਬਾ ਦੇ ਆਖਰੀ ਦਰਸ਼ਨ ਕਰਨ ਵਾਸਤੇ ਕੋਈ ਵੀ ਨੌਕਰੀ ਕਰਨ ਨੂੰ ਤਿਆਰ ਹੈ ਜੀ ਹਾਲਾਂਕਿ ਉਹ ਐਕਸਟੈਂਡ ਕੁੜੀ ਦਾ ਕਿਤੇ ਹੋਰ ਵਿਆਹ ਹੋ ਗਿਆ ਮੁੰਡਾ ਉਹਨੂੰ ਕਹਿੰਦਾ ਜੇ ਮੈਥੋਂ ਵੀ ਨਾ ਕਿਤੇ ਹੋਰ ਵਿਆਹ ਕਰਾਇ ਜਿਹੜਾ ਤੇਰੇ ਵਿਆਹ ਚ ਗੰਦ ਪਾਊਗਾ ਲਗਾਣ ਰਹੀ ਦੁਨੀਆਂ ਹਾਂਜੀ ਹਾਂਜੀ ਉਹਦਾ ਬਹਿਰ ਖਰਾਬ ਕਰ ਨੂੰ ਫਿਰਦਾ ਹਾਂਜੀ ਉਹ ਕਿਵੇਂ ਕਹਿੰਦਾ ਛੱਡ ਗਈਂ ਸੁਹਣੀਏ ਤੂੰ ਅੱਧ ਵਿੱਚ ਕਰਨੀ ਇਹ ਮੱਛੀਆਂ ਦਾ ਫੜੋ ਮੱਛੀਆਂ ਦਾ ਫੜੋ ਗਾਣਾ ਨਹੀਂ ਇਹ ਸਿੱਧਾ ਅੱਧ ਵਿੱਚ ਕਾਰ ਹੈ ਜੀ ਕਮਾਨ ਤਾਂ ਇਹ ਐਦਾਂ ਹੁੰਦਾ ਡਾਂਸ ਕਰਿਆ ਹਾਂਜੀ ਹੁਣ ਗਾਣਾ ਸੁਣੋ ਜੀ ਸਰ ਕਿੱਛ ਡਿੱਗੀਆਂ ਸੋਹਣੀਆਂ ਤੂੰ ਅੱਧ ਵਿੱਚ ਕਾਰ ਨਹੀਂ ਤੇਰੀ ਢੋਲੀ ਵਾਲੀ ਕਾਰ ਆੜਕੇ ਨੀ ਟੈਂਟ ਤੇਰੇ ਵਿਆਹ ਦਾ ਪਾੜਕੇ ਨੀ ਟੈਂਟ ਤੇਰੇ ਵਿਆਹ ਦਾ ਬਰਾਤਿਆਂ ਨੂੰ ਕੁੱਟਾਂਗੇ ਛਾੜਕੇ ਛਾੜਕੇ ਕਟਾਪਾ ਹਲਵਾਈ ਨੂੰ ਚਲੇਤੀਆਂ ਤੇਰੇ ਤਾਂ ਭੁਕਾਂਗੇ ਆੜਕੇ ਆ ਖਰਾਬ ਕਰਾਂਗੇ ਠੀਕ ਹੈ ਜੀ ਤੁਹਾਨੂੰ ਠੱਲੇ ਵਾਲੀਆਂ ਜਿਹਾਆਂ ਆਪਣਾ ਰੇਤੇਆਂ ਜਾਂ ਜਲੇਬੀਆਂ ਲਾਈਨਸ ਕੀ ਬਟਾ ਹੈ ਚੱਕਲੇ ਪੱਤੇ ਆ ਆ ਆ ਤਾਂ ਮੇਰੀ ਗੱਲ ਸੁਣ ਵੀ ਤੈਨੂੰ ਕੁੜੀ ਨਾਲ ਗੁੱਸਾ ਹੋ